ਕੀ ਕਰੀ ਜਾਨੇ ਆ ਥੋੜੇ ਪਿੱਛੇ ਕਰ ਲਓ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸੋਸ਼ਲ ਮੀਡੀਆ ਦੇ ਜਿੰਨੇ ਵੀ ਮੰਚਾਂ ਤੋਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਕਿਸ ਹੁਣ ਕਰ ਕਰ ਪਚਾਉਣ लड़ाई ਲੜਾਈ लड़ रहे हैं ਆ ਤੇ ਲੋਕਾਂ ਨੇ ਸਾਨੂੰ ਉਹਦਾ ਫਤਵਾ ਵੀ ਦਿੱਤਾ ਹੈ ਲੋਕਾਂ ਨੇ ਆਪਣਾ ਫਰਜ਼ ਨਿਭਾਤਾ ਪੰਜਾਬ ਦੇ ਲੋਕਾਂ ਨੇ ਹੁਣੇ ਵਾਰੀ ਸਾਡੀ ਹੈ ਦਿਨ ਰਾਤ ਕੀਤਾ ਅਸੀਂ ਹਰ ਰੋਜ਼ ਕੋਈ ਨਾ ਕੋਈ ਲੋਕਾਂ ਪੱਖੀ ਫੈਸਲੇ ਹੋ ਰਹੇ ਨੇ ਤੇ ਲੋਕ ਖੜੇ ਮੱਥੀ ਉਹਨਾਂ ਨੂੰ ਪ੍ਰਮਾਣ ਕਰ ਰਹੇ ਨੇ ਤੇ ਮੈਂ ਵਾਦਾ ਕੀਤਾ ਸੀ ਕਿ ਅੱਜ ਦੇ ਦਿਨ ਇੱਕ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਹੈ ਉਹ ਜਾਰੀ ਕੀਤਾ ਜਾਊਗਾ ਇੱਕ ਫੋਨ ਪੰਜਾਬ ਦੇ ਵਿੱਚ ਕੋਈ ਵੱਡ ਤੁਰਿਸ਼ਵਤ ਮੰਗੇ ਜਾਂ ਕੋਈ ਕਮਿਸ਼ਨ ਮੰਗੇ ਤਾਂ ਉਸ ਨੰਬਰ ਤੇ ਜਿਹੜਾ ਹੈ ਵੀਡੀਓ ਬਣਾ ਕੇ ਜਾਂ ਆਡੀਓ ਬਣਾ ਕੇ ਭੇਜ ਸਕਦੇ ਆ ਲੋਕ ਸਾਡਾ ਸਟਾਫ ਜਿਹੜਾ ਹੈ ਉਹ ਬੰਤ ਰਿਚਾਰਜ ਕਰੂਗਾ ਜਾਂਚ ਕਰਕੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਭਾਵੇਂ ਉਹ ਕੋਈ ਅਫਸਰ ਹੋਵੇ ਭਾਵੇਂ ਸਾਡਾ ਕੋਈ ਮੰਤਰੀ ਹੋਵੇ ਭਾਵੇਂ ਕੋਈ ਵਿਧਾਇਕ ਬੱਡੀ ਸ਼ਹਾਦਤ ਲਈ ਸ਼ਹੀਦੀ ਆਜ਼ਮ ਭਗਤ ਸਿੰਘ ਭਰਾ ਜਹਾਨਾ ਸ਼ਹੀਦਾਂ ਲਈ ਇਹੀ ਹੈ ਕਿ ਉਹਨਾਂ ਨੂੰ ਥੋੜਾ ਜਿਹਾ ਸਕੂਨ ਮਿਲੇ ਕਿ ਹਾਂ ਉਹਨਾਂ ਦੀ ਘਰ ਘਰ ਆਜ਼ਾਦੀ ਪਹੁੰਚਾਉਣ ਦੀ ਜਿਹੜੀ ਮੁਹਿੰਮ ਹੈ ਉਹਦੇ ਲਈ ਥੋੜਾ ਬਹੁਤ ਕਦਮ ਚੁੱਕਿਆ ਗਿਆ ਹੈ ਬੜੀ ਜਲਦੀ ਤੁਹਾਨੂੰ ਉਸ ਨੰਬਰ ਦੀ ਡਿਟੇਲ ਵਗੈਰਾ ਸਾਰੀ ਮਿਲ ਜੂਗੀ ਤੇ ਮੈਂ ਤੁਹਾਡਾ ਵੀ ਧੰਨਵਾਦ ਹੈ ਕਿ ਤੁਸੀਂ ਇੱਥੇ ਇੰਤਜ਼ਾਰ ਕੀਤਾ ਹੈ ਤੁਹਾਡੇ ਵਿੱਚ ਹੋਰ ਵੀ ਐਲਾਨ ਆਉਣ ਵਾਲੇ ਦਿਨਾਂ ਚ ਹੋਣਗੇ ਔਰ ਜਿਹੜੇ ਕਿ ਤੁਸੀਂ ਤੁਹਾਡੇ ਨਾਲ ਹੀ پوری ਦੁਨੀਆ ਦੇ ਵਿੱਚ ਜਾਣਗੇ ਬਾਅਦ ਵਿੱਚ ਹੋਕਰੋ ਜਾਣੀ ਠੀਕ ਹੈ ਸਰ ਇੱਕ ਮਿੰਟ ਦੇ